ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਖਬਰ ਤੇ ਮੈਂ ਹਾਂ ਤੁਹਾਡਾ ਆਪਣਾ ਸ੍ਰਿੰਦਰ ਸਿੰਘ ਜੇ ਕੱਲ ਗੱਲ ਕਰ ਲਈਏ 2022 ਦੀਆਂ ਚੋਣਾਂ ਦੀ ਪਟਿਆਲਾ ਦਿਹਾਤੀ ਤੋਂ ਆਜ਼ਾਦ ਉਮੀਦਵਾਰ ਜਸਦੀਪ ਸਿੰਘ ਨਿੱਕੂ ਨੇ ਕੀਤੀ ਮੀਟਿੰਗ ਵਿਧਾਨ ਸਭਾ ਹਲਕਾ ਦਿਹਾਤੀ ਪਟਿਆਲਾ ਤੋਂ ਆਜ਼ਾਦ ਉਮੀਦਵਾਰ ਦੀ ਤੌਰ ਤੇ ਵਿਧਾਨ ਸਭਾ ਚੋਣਾਂ ਦੇ ਚੋਣਾਂ ਲੜ ਰਹੇ ਜਸਦੀਪ ਸਿੰਘ ਨਿੱਕੂ ਨੇ ਅੱਜ ਅਰਪਨ ਸਟੇਟ ਪਟਿਆਲਾ ਵਿਖੇ ਬਰਕਰਾੰ ਦੀ ਇੱਕ ਮੀਟਿੰਗ ਕੀਤੀ जिस ਵਿੱਚ ਆਗਾਮੀ ਚੋਣਾਂ ਬਾਰੇ ਰਣਨੀਤੀ ਤਿਆਰ गई इस मीटिंग ਮੀਟਿੰਗ ਦੌਰਾਨ ਗੁਰਦਾਸ ਸਿੰਘ ਜਸਮਨ ਜੋ ਸਿੰਘ ਕੰਗੂੜਾ ਜਗਵਿੰਦਰ ਸਿੰਘ ਢਾਲੀਵਾਲ ਪ੍ਰਤਾਨਦ ਪਰਦੋਮਣ ਸਿੰਘ ਇੱਕਮ ਸਿੰਘ ਢਾਲੀਵਾਲ ਨਿਸ਼ਾਤਰ ਸਿੰਘ ਭੁਪਿੰਦਰ ਸਿੰਘ ਤਰਸੀਮ ਸਿੰਘ ਬਰੇਟਾ ਜੀਐਸਜੀ ਮਾ ਬੂਟਾ ਸਿੰਘ ਮੌਜੂਦ ਇਹਨਾਂ ਨੇ ਨਾਬਾ छोटा ਛੋਟਾ शहर है ਹੈ ਉੱਥੇ ਇਹਨਾਂ रुजगार ਪਰਿਵਾਰ ਦੀ ਰੁਜ਼ਗਾਰ ਪ੍ਰਤੀ ਜਿਹੜੀ ਦੇਣ ਹੈ ਉਹ ਸਕੂਟਰ ਫੈਕਟਰੀ ਦੀ ਜੀ ਆਪਾਂ ਗੱਲ ਕਰੀਏ ਉਹ ਸਾਰੀ ਫੈਕਟਰੀ ਦੀ ਜਿਹੜੀ ਦੇਣ ਹੈ ਉਹ ਇਹਨਾਂ ਦੇ ਪਰਿਵਾਰ ਲੈ ਕੇ ਆਏ ਫੋਰਲਿਕਸ ਫੈਕਟਰੀ ਨਾਬਾ ਉਹ ਇਹਨਾਂ ਦੇ ਪਰਿਵਾਰ ਦੀ ਦੇਣ ਹੈ ਉਹ ਵੀ ਇਹਨਾਂ ਦਾ ਪਰਿਵਾਰ वो भी ਇਹਨਾਂ ਦਾ ਪਰਿਵਾਰ ਲੈ ਕੇ ਆਇਆ ਸੋ ਮੈਂ ਇਹ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਵੀ ਨਾਬਾ ਇਹਨਾਂ ਦਾ ਜੱਦੀ ਹਲਕਾ ਰਹਾ ਜਿੱਥੇ ਲੋਕਾਂ ਨੇ ਇਹਨਾਂ ਨਾਲ ਬਹੁਤ ਪਿਆਰ ਕੀਤਾ ਔਰ ਇਹਨਾਂ ਨੇ ਵੀ ਲੋਕਾਂ ਲਈ ਬਹੁਤ ਕੁਝ ਕੀਤਾ ਅੱਜ ਨਾਬੇ ਦੇ 70% ਨੌਜਵਾਨ ਰੁਜ਼ਗਾਰ ਦੇ ਉੱਪਰ ਲੱਗੇ ਹੋਏ ਨੇ ਆਪਣੇ ਹਲਕੇ ਦੇ ਵਿੱਚ ਇੱਕ ਵੀ ਫੈਕਟਰੀ ਨਹੀਂ ਲਵਾ ਇੱਕ भी ਨਵਾਂ कोई स्कूल ਨਹੀਂ अपडेट कर सके ਤਾਂ ਇਹਨਾਂ तो ਆਪਾਂ ਕੀ ਉਮੀਦ ਰੱਖ ਸਕਦੇ ਆ ਆਪਾਂ ਨੂੰ ਕਿਸੇ ਵੀ ਆਪਾਂ ਇਨਸਾਨ ਨੂੰ ਵੋਟ ਪਾਉਨੇ ਆ ਜਾਂ ਕਿਸੇ ਨੂੰ ਆਪਣਾ ਨੁਮਾਇੰਦਾ ਚੁਣਦੇ ਆ ਘੱਟੋ ਘੱਟ ਆਪਾਂ ਨੂੰ ਉਹਦੀ ਜਿਹੜੀ ਬੈਕਗ੍ਰਾਉਂਡ ਹੈ ਉਹਦੇ ਪਿਛੋਕੜ ਬਾਰੇ ਜ਼ਰੂਰ ਉਹ ਸਾਰੀ ਜ਼ਮੀਨ ਇਹਨਾਂ ਦੇ ਪਰਿਵਾਰ ਵੱਲੋਂ ਜਿਹੜੀ ਹੈ দান ਕਰੀ ਹੋਈ ਹੈ 24 ਨੰਬਰ ਫਾਟਕ ਤੇ ਕੁੜੀਆਂ ਦਾ ਕਾਲਜ ਹੈ ਬੀਐਡ ਕਾਲਜ ਕੁੜੀਆਂ ਦਾ ਉਹ ਸਾਰੀ ਜ਼ਮੀਨ ਜਿਹੜੀ ਹੈ ਇਹਨਾਂ ਦੇ ਪਰਿਵਾਰ ਦੀ দান ਕੀਤੀ ਹੋਈ ਹੈ ਉਹ ਇਹਨਾਂ ਦੇ ਪਰਿਵਾਰ ਦੀ ਹਮੇਸ਼ਾ ਚੋਚ ਰਹੀ ਹੈ ਵੀ ਜੇ ਅਸੀਂ ਲੋਕਾਂ ਦੀ ਸੇਵਾ ਕਰਾਂਗੇ ਤਾਂ ਹੀ ਲੋਕ ਸਾਡੇ ਪਾ ਇਹਨਾਂ ਦੀ ਜਿਹੜੀ ਸੋਚ ਹੈ ਹਮੇਸ਼ਾ ਇਸ ਤੋਂ ਵੱਖਰੀ ਰਹੀ ਹੈ ਕਿਉਂਕਿ ਇਹਨਾਂ ਦੇ ਜਿਹੜੇ ਪਰਿਵਾਰ ਨੇ ਹਮੇਸ਼ਾ ਲੋਕ ਭਲਾਈ ਦੇ ਕੰਮ ਕਰੇ ਆਪਾਂ ਬਹੁਤ ਆਪਣਾ ਹਲਕਾ ਇੱਕ ਕਰਮਾ ਵਾਲਾ ਹਲਕਾ ਮੰਨੂਗਾ ਮੈਂ ਵੀ ਆਪਣੇ ਵਰਗੇ ਆਪਣੇ ਹਲਕੇ ਨੂੰ ਇੱਕ ਵਧੀਆ ਨੁਮਾਇੰਦੇ ਜਿਹੜੇ ਨੇ ਉਹ ਮਿਲਣ ਜਾ ਰਹੇ ਨੇ ਬੇਨਤੀ ਲੈ ਕੇ ਅਸੀਂ ਤੁਹਾਡੇ ਕੋਲੇ ਆਏ ਆਂ लीडर ਜਿਨ੍ਹਾਂ ਦਾ ਪਿਛੋਕੜ बहुत कुछ ਬੋਲਦਾ ਹੈ ਜੇ ਇਹੋ ਜਿਹੇ ਲੀਡਰ ਅੱਗੇ ਆਉਣਗੇ ਤਾਂ ਹੀ ਆਪਣੇ ਹਲਕੇ ਦਾ ਭਲਾ ਹੋ ਸਕੇਗਾ ਤਾਂ ਹੀ ਆਪਣੇ ਪੰਜਾਬ ਦਾ ਵੀ ਭਲਾ ਹੋ ਸਕੂਗਾ ਦੂਜੇ ਪਾਸੇ ਇਹ ਝਾੜੂ ਵਾਲੇ ਵੀ ਤੁਰੇ ਫਿਰਦੇ ਨੇ ਝਾੜੂ ਵਾਲੇ ਪਤਾ ਨਹੀਂ ਜਾਂ ਇਹ ਤੱਕੜੀ ਵਾਲੇ ਸਮਝਦੇ ਨੇ ਵੀ ਜਿਹੜੇ ਮਰਜ਼ੀ ਬੰਦੇ ਨੂੰ ਅਸੀਂ ਝਾੜੂ ਦੇ ਕੇ ਭੇਜ ਦਾਂਗੇ ਜਾਂ ਜਿਹੜੇ ਮਰਜ਼ੀ ਬੰਦੇ ਨੂੰ ਅਸੀਂ ਤੱਕੜੀ ਦੇ ਕੇ ਭੇਜ ਦਾਂਗੇ ਲੋਕ ਵੋਟਾਂ ਪਾ ਦੇਣਗੇ ਤੁਸੀਂ ਅਾ ਝਾੜੂ वाले ਤੇ ਆ ਤੱਕੜੀ ਵਾਲਿਆਂ ਨੂੰ ਤੁਸੀਂ ਅੱਜ ਤੱਕ ਕਦੇ ਕਿਤੇ ਨੇ ਦੇਖਿਆ ਹੋਵੇ ਤਾਂ ਦੱਸ ਸਕਦੇ ਸਿਰਫ ਪਤਾ ਨਹੀਂ ਝਾੜੂ ਚੱਕ ਕੇ ਆ ਜਾਂਦੇ ਨੇ ਸਾਨੂੰ ਲੋਕ ਵੋਟਾਂ ਪਾ अपने ਪਾਰਟੀ ਦੇ ਮੂਹ ਨੂੰ ਪਰ ਆਪਾਂ ਨੇ ਆਪਣੇ ਹਲਕੇ ਦੀ ਨੁਮਾਇੰਦਗੀ ਕਰਵਾਉਣੀ ਹੈ ਆਪਣਾ ਹਲਕਾ ਉਸ ਬੰਦੇ ਦੇ ਹੱਥਾਂ 'ਚ ਦੇਣਾ ਹੈ 5 ਸਾਲਾਂ ਵਾਸਤੇ ਤਾਂ ਆਪਾਂ ਨੂੰ ਜ਼ਰੂਰ ਇਸ ਚੀਜ਼ ਬਾਰੇ ਸੋਚਣਾ ਪਊਗਾ ਪਾਰਟੀਵਾਦੀਆਂ ਤੋਂ ਆਪਾਂ ਨੂੰ ਉੱਪਰ ਉੱਠ ਕੇ ਕੇਜਰੀਵਾਲ ਸਾਹਿਬ ने कहा ਸੀ ਅਸੀਂ ਸਾਫ਼ ਛਵੀ ਵਾਲੇ ਜਿਹੜੇ ਬੰਦਿਆਂ ਨੂੰ ਅੱਗੇ ਕਰਾਂਗੇ ਪਰ ਇਸ ਬੰਦੇ ਦੇ ਉੱਪਰ 420 ਦੇ ਪਰਚੇ ਦਰਜ ਨੇ ਜ਼ਮੀਨਾਂ ਇਹਨਾਂ ਨੇ ਦੱਬੀਆਂ ਹੋਈਆਂ ਨੇ ਮਕਾਨ ਇਹਨਾਂ ਦੇ ਦੱਬੇ ਹੋਏ ਨੇ ਤਾਂ ਇਹ ਜਿਹੇ ਜਿਹੜੇ ਲੋਕ ਨੇ ਉਹ ਕਦੇ ਵੀ ਆਪਣੇ ਗਰੀਬ ਲੋਕਾਂ ਦਾ ਭਲਾ ਨਹੀਂ ਕਰ ਸਕਦੇ ਸੋ ਉਮੀਦ ਕਰੂੰਗਾ ਤੁਹਾਡੇ ਤੇ ਵੀ ਤੁਸੀਂ ਕਾਕਾ ਜਸਦੀਪ ਨਿੱਕੂ ਜਿੱਤੇ ਭਰੋਤਾਂ ਕਰੋਗੇ ਇਹਨਾਂ ਨੂੰ ਵੱਧ ਤੋਂ ਵੱਧ ਆਪਣੀ ਤੇ ਆਪਾਂ होर भी ਵੀ ਜਿਹੜੇ आले ਆਲੇ कोई ਕੋਈ है कोई ਕੋਈ ਭੈਣ कोई ਆ ਕੋਈ है ਸੰਬੰਧੀ ਹੈ ਉਹਨਾਂ ਨੂੰ ਵੀ ਫੋਨ ਕਰਕੇ ਜਰੂਰ ਕਹੋ ਵੀ ਇਮਾਨਦਾਰ ਬੰਦਿਆਂ ਨੂੰ ਅੱਗੇ ਲੈ ਕੇ ਆਓ ਨਿੱਕੂ ਜੀ ਬਹੁਤ ਇਮਾਨਦਾਰ ਇਨਸਾਨ ਨੇ ਇਹਨਾਂ ਵਰਗੇ ਬੰਦੇ ਆਪਾਂ ਨੂੰ ਪੰਜਾਬ ਨੂੰ ਬਚਾ ਸਕਦੇ ਨੇ ਤੇ ਆਪਣੇ ਹਲਕੇ ਨੂੰ ਵੀ ਬਚਾ ਸਕਦੇ ਨੇ ਸੋ ਬਹੁਤ ਧੰਨਵਾਦ ਤੁਹਾਡਾ ਤੇ ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਕਾਕਾ ਅਰਬਨ ਨਿਸ਼ਟ ਦੇ ਨਗਰ ਨਿਵਾਸੀਓ ਪਤੇ ਪ੍ਰਮਾਨ ਕਰੋ ਵਾਈਡੂ ਜੀ ਦਾ ਖਾਤਸਾ ਵਾਈਡੂ ਡਿੱਕੀ ਖਾਤੇ ਮੈਂ ਤੁਹਾਨੂੰ ਬਲਾਲ ਕੁਸ਼ਵੰਤ ਨੇ ਮੇਰੇ ਛੋਟੇ ਭਰਾ ਕੁਸ਼ਵੰਤ ਨੇ ਤੁਹਾਨੂੰ ਮੇਰੇ ਇੱਥੇ ਚੌਕੜ ਦੱਸਿਆ ਮੇਰੇ ਪਰਿਵਾਰ ਬਾਰੇ ਦੱਸਿਆ ਅਸੀਂ ਜੋ ਵੀ ਕੀਤਾ ਨਾਬੇ ਹਲਕੇ ਵਿੱਚ ਇਹ ਸਾਡੀ ਕੋਈ ਦੀਨ ਨਹੀਂ ਸੀ ਇਹ ਸਾਡਾ ਫਰਜ਼ ਸੀ ਲੋਕਾਂ ਨੇ ਬੜੇ ਲੰਬੇ ਸਮੇਂ ਤੋਂ ਸਾਨੂੰ ਬੜਾ ਸਾਡੇ ਪਰਿਵਾਰ ਨੂੰ ਬੜਾ ਮਾਨ ਸਤਿਕਾਰ ਦਿੱਤਾ ਬੜਾ ਪਿਆਰ ਦਿੱਤਾ ਇਹ ਸਾਡਾ ਫਰਜ਼ ਸੀਗਾ ਕਿ ਅਸੀਂ ਵੀ ਉਹਨਾਂ ਲਈ ਕੁਝ ਕਰਕੇ ਦਿਖਾਈਏ ਸਾਡੇ ਪਰਿਵਾਰ ਦੀ ਹਮੇਸ਼ਾ ਹੀ ਸੋਚ ਰਹੀ ਹੈ ਕਿ ਅਗਰ ਅਸੀਂ ਲੋਕਾਂ ਨੂੰ ਰੋਜ਼ਗਾਰ ਦੇਵਾਂਗੇ ਉਸ ਤੋਂ ਹੀ तरक्की कहने ਆ ਵਿਕਾਸ ਕਹਿੰਦੇ ਆ ਨਾ ਕੀ ਆ ਜਿਹੜੇ ਆਪਾਂ ਨੂੰ ਪਿਛਲੇ 75 ਸਾਲਾਂ ਤੋਂ ਜਿਹੜੇ ਇੱਥੇ ਦੇ ਸਿਆਸਦਾਨ ਨੇ ਨਮਾਇंदे ਨੇ ਆਪਾਂ ਨੂੰ ਕਲੀਆਂ ਨਾਲੀਆਂ ਜੀ ਉਜਾੜਦੇ ਰੱਖਦੇ ਨੇ ਸਾਡਾ ਪਰਿਵਾਰ ਬੜੇ ਲੰਬੇ पार्टी ਤੋਂ ਕਾਂਗਰਸ ਪਾਰਟੀ ਵਿੱਚ ਸੀਗਾ ਮੈਂ ਦੇਤਰਾਂ ਮੁੱਖ ਅਧਿਆਸੀ ਦਾ ਜੋ ਕਿ ਮੈਨੂੰ ਪਿਛਲੀ ਵਾਰ ਮੈਂ ਵੋਟ ਕੈਪਟਰ ਅਮਰਿੰਦਰ ਸਿੰਘ ਨੂੰ ਪਾਈ ਸੀ ਕਿ ਉਹਨਾਂ ਨੇ ਬੁਖਤਾ ਸਾਹਿਬ ਚੱਕ ਕੇ ਸੌਂਖਾਈ ਸੀ ਕਿ ਅਸੀਂ ਲੋਕਾਂ ਦਾ ਭਲਾ ਕਰਾਂ ਜਦ ਮੈਂ ਦੇਖਿਆ ਕਿ ਆਪ ਦੇ ਸੀਸਵਾ ਫਾਰਮ ਤੋਂ ਨਿਕਲਦੇ ਨਹੀਂ ਪਏ ਤੇ ਲੋਕਾਂ ਦਾ ਕੋਈ ਭਲਾ ਨਹੀਂ ਹੋ ਰਿਹਾ ਲੋਕਾਂ ਦਾ ਬੁਰਾ ਹਾਲ ਹੈ ਕਰੋਨਾ ਦੀ ਮਾਰਾ ਮਾਰੀ ਵਿੱਚ ਗਰੀਬ ਬੰਦਿਆਂ ਦਾ आम आदमी पार्टी में ਸ਼ਾਮਲ ਹੋ ਗਏ। ਸੋਚਿਆ ਸੀਗਾ ਕਿ ਸ਼ਾਇਦ ਇੱਕ ਨਵੀਂ ਪਾਰਟੀ ਹੈ ਇਹ ਲੋਕਾਂ ਦੇ ਭਲਾ ਕਰਨਾ ਚਾਹੀਦੀ। ਪਰ ਬੜੀ ਦੁਖੀ ਗੱਲ ਹੈ। ਆ ਜਿਹੜੇ ਇਸ ਪਾਰਟੀ ਆ ਜਿਹੜੀ ਝਾਰੂ ਪਾਰਟੀ ਹੈ। ਇਹਨਾਂ ਦਾ ਜਿਹੜਾ ਪ੍ਰਧਾਨ ਹੈ ਉਹਨ ਮਹਿਤੀਆ ਪਾਰਟੀਆ ਨਾਲ ਇਹਨਾਂ ਦਾ ਵੀ ਗਰੂਰ ਹੈ। ਝੂਠ ਬੋਲਣ ਵਿੱਚ ਸਭ ਤੋਂ ਮਾੜਾ ਹੈ। ਸਭ ਤੇ ਪੰਜਾਬ ਵਾਸਤੇ ਇਹ ਸਭ ਤੋਂ ਮਾੜਾ ਹੈ ਇਸ ਲਈ ਮੈਂ ਤੁਹਾਨੂੰ ਦੋ ਤਿੰਨ ਗੱਲਾਂ ਇਹਦੀ ਦੱਸਦਾ ਐਥੇ ਜਾਂਦਾ ਮੈਂ ਪੰਜਾਬ ਦਾ ਮੈਤਰੀਆ ਇੱਥੋਂ ਨਿਕਲਦਾ ਦਿੱਲੀ ਪਹੁੰਚਦਾ ਹੈ ਦਿੱਲੀ ਹਾਈ है ਸੁਪਰੀਮ ਕੋਰਟ ਵਿੱਚ ਅਰਜੀ ਦਿੰਦਾ ਹੈ ਕਿ ਪੰਜਾਬ ਦਾ ਧੂਆ ਦਿੱਲੀ ਦਾ ਵਾਤਾਵਰਣ ਖਰਾਬ ਕਰਦਾ पर ਕੁਰਾਲੀ ਕੱਲੀ ਅਸੀਂ ਪੰਜਾਬ ਦੀ ਜਿਲਾਨੀਆਂ ਹਰਿਆਣੇਸ਼ ਵੀ ਚਲਦੀ ਜਾਂ ਪਾਕਿਸਤਾਨ ਚ ਨਹੀਂ ਚਲਦੀ ਕੱਲਾ ਪੰਜਾਬ ਦਾ ਤੂੰ ਆਈ ਉਥੇ ਦਾ ਵਾਤਾਵਰਣ ਜਵਾਬਦਾਰ ਦੋ ਹਫਤੇ ਪਹਿਲਾਂ ਇੱਕ ਬਿਆਨ ਦਿੱਤਾ ਇਹਨੇ ਅਖਬਾਰਾਂ ਵਿੱਚ ਕਿ ਪੰਜਾਬ ਵਿੱਚ ਸਰਕਾਰ ਬਣਨ ਤੇ ਦਿੱਲੀ ਦੇ ਪਾਣੀ ਦੇ ਮਸਲੇ ਹੱਲ ਹੋ ਜਾਣਗੇ ਸਾਡੇ ਕੋਲੇ ਤਾਂ ਪਹਿਲਾਂ ਹੀ ਪਾਣੀ ਘਟ ਹੈ ਸਾਡਾ ਪਾਣੀ ਵੀ ਇਹ ਲੈ ਜਾਣਾ ਚਾਹੁੰਦਾ ਕੱਲ ਟ੍ਰਿਬਿਊਨ ਵਿੱਚ ਇਹਨੇ ਨਵਾਂ ਬਿਆਨ ਦਿੱਤਾ ਕਹਿੰਦਾ ਕਿ ਪੰਜਾਬ ਵਿੱਚ ਨਸ਼ਾ ਦਾ ਕੋਈ ਮੁੱਦਾ ਹੀ ਨਹੀਂ ਹੈ ਇਹ ਤਾਂ ਸਿਰਫ ਚੋਣਵੀ ਮੁੱਦਾ ਮੇਰੀ ਮਾਤਾ ਪਿਤਾ ਬੈਠੀਆਂ ਨੇ ਤੁਸੀਂ ਦੱਸੋ ਕਿ ਨਸ਼ਾ ਕੋਈ ਮੁੱਦਾ ਨਹੀਂ ਪੰਜਾਬ ਵਿੱਚ ਕਿ ਆਪਣੇ ਜਿਹੜੇ ਬੱਚੇ ਗਲਤ ਰਾਹ ਪਏ ਨੇ बंदा ਇਹ ਬੰਦਾ ਇਹ じゃ ਆਏਗਾ ਜਿਹਨੂੰ ਪਤਾ ਹੀ ਨਹੀਂ ਕਿ ਪੰਜਾਬ ਦੇ ਮੁੱਦੇ ਕੀ ਨੇ ਫਿਰ ਵੱਡੇ ਵੱਡੇ ਬੋਰਡ ਲਾਦਾ ਹੈ ਸਰਕਾਰ हजार ਦਊਗਾ ਹਰੇਕ ਮਹਿਲਾ ਨੂੰ साल ਰੁਪਿਆ ਮਹੀਨਾ ਦਊਗਾ 18 ਸਾਲ ਦੀ ਉਮਰ ਤੋਂ ਬਾਅਦ ਮੈਂ ਤੁਹਾਨੂੰ ਅੱਜ ਦੱਸਣਾ ਚਾਹਣਾ ਇਹਦਾ ਕਿ ਇਹ ਤਿੰਨ ਵਾਰੀ ਮੁੱਖ ਮੰਤਰੀ ਰਹਿ ਅੱਜ ਤੱਕ ਦਿੱਲੀ ਦੀ ਮਹਿਲਾ ਨੂੰ ਇਹਨੇ 1 ਰੁਪਿਆ ਨਹੀਂ ਦਿੱਤਾ ਅਗਰ ਉੱਥੇ ਦੀ ਦੇ ਸਕਿਆ ਕੀ ਲੱਗਦਾ ਤੁਹਾਨੂੰ ਜਿੱਥੇ ਸਾਡੀ ਸਰਕਾਰ ਚਲਾਈ ਹੈ ਆਪਾਂ ਨੂੰ ਦੇ ਦੂਗਾ ਉੱਥੇ ਕੁੱਲ 440 ਬੰਦਿਆਂ ਨੂੰ ਰੋਜ਼ਗਾਰ ਦਿੱਤਾ ਹੈ ਉਹਨਾਂ ਵਿੱਚੋਂ ਵੀ ਅੱਧੇ ਕੇਸ ਡੈਥ ਕੇਸ ਦੇ ਜੀ ਰਵੈਤੀ ਪਾਰਟੀਆਂ ਆਪਣੇ ਨਾਲ ਝੂਠੇ ਵਾਦੇ ਪਹਿਲਾਂ ਕਰਦੀ ਰਹੀਆਂ ਨੇ ਆ आ गया ਆ तो ਦਿੱਲੀ ਤੋਂ ਝੂਠੇ ਵਾਦੇ ਕਰਨ ਨੂੰ ਆਪਾਂ ਨੂੰ ਇਹਨਾਂ ਤੋਂ ਬਚ ਕੇ ਆਪਾਂ ਨੂੰ ਇਹਨਾਂ ਨੂੰ ਇਹਨਾਂ ਤੋਂ ਬਚਣ ਦੀ ਲੋੜ सरकार ਅਸਲੀਅਤ ਹੈ ਅਸਲੀਅਤ ਇਹ ਹੈ ਕਿ ਅੱਜ ਜੋ ਸਰਕਾਰ सरकारी नौकरियां सरकार नहीं दे सकती क्योंकि जो इनने जो سیاستਦਾਨਾਂ ने ਇੰਨਾ ਕਰਜ਼ਾ ਝੜਾਤਾ ਹੈ ਜੋ सालाना सरकार दी आमदनी है ਉਹਦੇ ਅੱਧੇ ਪੈਸੇ ਤੇ ਸਿਰਫ ਤੇ ਸਿਰਫ ਵਿਆਜ ਦੇਣ ਵਿੱਚ ਜਾਂਦੇ ਨੇ ਅਸਲ ਤੇ ਇੱਕ ਰੁਪਈਆ ਨਹੀਂ ਮੁੜਿਆ ਅਜੇ ਤੱਕ ਤੇ ਅੱਧੇ ਪੈਸੇ ਤਨਖਾਹਾਂ ਵਿੱਚ ਜਾਂਦੇ ਨੇ ਅਸੀਂ ਨਵੇਂ ਸਰੋਂ ਕਿੱਥੋਂ ਅਜੀ सिर्फ ਤੇ सिर्फ नौकरियां तब ਦੇ ਸਕਦੇ ਆ ਜਦ ਆਪਾਂ ਇਬਾਨ ਦਾ ਲੋਕਾਂ लेके ਮੂਰੇ क्योंकि ਕੇ ਆਉਣਾ ਕਿਉਂਕਿ ਆਇਨੀ आम सरकार ਦੀ ਆਮ ਸਰਕਾਰ ਦੇ ਅੰਦਰ ਨਹੀਂ ਵੱਧ ਚੱਲਦੀ ਵੱਧ ਚੱਲਦੀ ਹੈ ਪਰ ਜਿਹੜੇ ਹੁਣ ਤੱਕ ਆਪਾਂ ਨਮਾਇंदे ਚੁਣੇ ਨੇ ਜਿਹੜੇ ਹੁਣ ਤੱਕ ਮੂਰੇ ਹੈ ਸਿਆਸਦਾਨ ਜਿਹੜੇ ਹੈਗੇ ਇਹਨਾਂ ਸਾਰਿਆਂ ਨੇ ਢਲ ਕੇ ਪੰਜਾਬ ਨੂੰ ਪਿਛਲੇ 15 मैं ਤੁਹਾਨੂੰ ਇੱਕ ਛੋਟਾ ਜਿਹਾ ਧਾਰਨ कि ਕਿ ਜਿਵੇਂ ਆ ਇਹਨਾਂ ਦਾ ਜਿਹੜਾ ਕਾਂਗਰਸ ਪਾਰਟੀ ਦਾ ਪ੍ਰਧਾਨ ਹੈਗਾ ਦਰਜੋਤ ਸਿੰਘ ਸਿੱਧੂ 2 ਮਹੀਨੇ ਪਹਿਲਾਂ ਉਹਦਾ ਹੀ ਬਿਆਨ ਤੁਹਾਨੂੰ ਮੈਂ ਦੱਸਦਾ ਉਹਨੇ ਕਿਹਾ ਸੀਗਾ ਕਿ ਰੇਤੇ ਵਾਲੇ ਕੰਮ ਚ ਸਰਕਾਰ ਦੀ ਸਲਾਣਾ ਅੰਦਰ 14000 ਕਰੋੜ ਇਹ ਅਗਰ ਇਹ ਹੀ ਵਿਭਾਗ ਸਰਕਾਰ ਚਲਾਵੇ ਫਿਰ ਘੱਟੋ ਘੱਟ 40000 एक ਵਿਭਾਗ ਨੇ ਜੋ 26000 ਕਰੋੜ ਰੁਪਇਆ ਇਹ ਸਿਆਸਤਦਾਨ ਗਾਇਬ ਕਰ ਰਹੇ ਨੇ जो पंजाब ਦਾ पैसा ਇਹ ਸਿਰਫ ਇੱਕ ਵਿਭਾਗ ਹੈ ਅਗਰ ਇਮਾਨਦਾਰ ਲੋਕ ਆਣ ਕੇ ਤਦ ਇਹ ਸਾਰੇ ਜਿਹੜੇ ਵਿਭਾਗ ਨੇ ਇਹ ਸਰਕਾਰ ਚਲਾਉਗੀ ਤਦ ਹੀ ਅਸੀਂ ਨਵੇਂ ਸਰੋ ਆਪਣੇ ਨੌਜਵਾਨ ਬੱਚਿਆਂ ਨੂੰ ਬੇਰੁਜ਼ਗਾਰਾਂ ਤੇ ਨਾਲ ਹੀ ਅਸੀਂ ਸਰਕਾਰ ਦੀ ਆਮਦਨ ਵਧਾ ਸਕਦੇ ਹਾਂ ਇੱਥੇ ਲਈ ਗੱਲ ਆਪਾਂ ਹੁਣ ਤੱਕ ਜਿਹੜੇ ਚੋਣੇ ਨਹੀਂ ਗੱਲ ਨੀਅਤ ਦੀ ਹੁੰਦੀ ਹੈ ਤੇ ਸੋਚ ਦੀ ਗੱਲ ਹੁੰਦੀ ਹੈ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਕੋਈ ਵੀ ਸਿਆਸਤਦਾਨ ਅਜੇ ਤੱਕ ਇੱਥੇ ਆਇਆ ਹੀ ਨਹੀਂ ਬੜੀ ਦੁਖਦੀ ਗੱਲ ਹੈ ਕਿ ਤੁਸੀਂ ਲੋਕਾਂ ਨੇ ਬਗੈਰ ਸੋਚੇ ਇਨਾਂ ਨੂੰ ਵੋਟਾਂ ਪਾਈਗੇ ਆਪਾਂ ਆ ਮੇਰੀ ਮਾਵਾ ਮੇਰੀ ਭੈਣਾ ਬੈਠੀਆਂ ਨੇ ਆਪਾਂ ਜੇ ਜਾਣਦੇ ਆ ਆਪਾਂ ਸਬਜ਼ੀ ਲੈਣ ਜਾਣਦੇ ਆ ਆਪਾਂ ਸਬਜ਼ੀ ਨੂੰ ਵੀ ਦੋ ਤਿੰਨ ਵਾਰੀ ਦੇਖਦੇ ਆ ਫਿਰ ਸਿਲੈਕਟ ਕਰਕੇ ਲੈਂਦੇ ਆ ਕਿ ਨਹੀਂ ਤੇ ਆਪਾਂ ਵੋਟਾਂ ਐਂ ਪਾਈਗੇ ਬੁਝਾਰ ਦੇਖੇ ਆਪਾਂ ਨਮਾਇਦ ਨਮੇਨ ਜਿਹੜਾ ਇਹ ਪਾਰਟੀਆਂ ਇੱਥੇ ਨਮਾਇਦੇ मेरी हाथ जोड़ के ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਪਾਰਟੀ ਬਾਜ਼ੀ ਤੋਂ ਉੱਟ ਕੇ ਇਮਾਨਦਾਰ ਲੋਕਾਂ ਨੂੰ ਮੂਰੇ ਲਿਆ ਜਿਹੜਾ ਤੁਹਾਡਾ ਸਹੀ ਮੈਨੇ ਨਾਲ ਅਸਲ ਤਰੀਕੇ ਨਾਲ ਤੁਹਾਡਾ ਭਲਾ ਕਰ ਸਕੇ ਆ ਜਿਹੜਾ ਅਰਬਨ ਸਟੇਟ ਹੈ ਆ ਨਾ ਹੀ ਤਾਂ ਕੋਈ ਪੰਚਾਇਤ ਵਿੱਚ ਆਂਦਾ ਹੈ ਨਾ ਕੋਈ ਮਨਿਸਪਲ ਕੋਆਪਰੇਸ਼ਨ ਚ ਆਂਦਾ ਹੈ ਤੇ ਤੁਹਾਨੂੰ ਇੱਕ ਇਹਦੇ ਮਹਿਕਮੇ ਨਾਲ ਛੱਡਦਾ ਹੈ ਇੱਕ ਐਸੇ ਮਹਿਕਮੇ ਦੇ ਆਸਰੇ ਛੱਡਦਾ ਜਿਹੜਾ ਤੁਸੀਂ ਇੱਕ ਕਮਰਾ ਪਾਣਾ ਫਿਰ ਐਨਓਸੀ ਤੁਹਾਨੂੰ ਅਗਰ ਕੋਈ ਰਜਿਸਟਰੀ ਕਰਾਣੀ ਹੈ ਤੁਹਾਨੂੰ ਕਿੱਥੇ ਜਾਂਦੇ ਹੋ ਤੁਸੀਂ ਐਨਓਸੀ ਲੈਣੇ ਐਨਓਸੀ ਪੁੱਡਾ ਤੋਂ ਕੋਈ ਇੱਥੇ ਸਕੂਲ ਨਹੀਂ ਕੋਈ ਇੱਥੇ ਡਿਸਪੈਂਸਰੀ ਨਹੀਂ ਇਹ ਗੱਲ ਤੁਹਾਡੀ ਵੋਟਾਂ ਨਹੀਂ ਇਹਨਾਂ ਲੋਕ ਤੁਸੀਂ ਲੋਕਾਂ ਨੇ अगर ਤੁਸੀਂ ਲੋਕਾਂ ने ਮੈਨੂੰ ਅਸ਼ੀਰਵਾਦ ਦਿੱਤਾ मेरे ਤੇ ਭਰੋਸਾ ਰੱਖਿਆ ਤੇ ਮੈਨੂੰ ਮੌਕਾ ਮਿਲਿਆ ਤੁਹਾਨੂੰ ਤੁਹਾਡੀ ਸੇਵਾ ਕਰਨ ਦਾ ਆ ਸਾਰਾ ਜਿਹੜਾ ਅਰਬਨ ਸਟਰੀਟ ਹੈ ਅਸੀਂ ਇਹਨੂੰ ਪਹਿਲੇ ਆਂਦੇ ਸਿਰ ਹੀ ਇਹਨੂੰ ਅਸੀਂ ਮਿਊਨਿਸਪਲ ਕੋਆਪਰੇਸ਼ਨ ਵਿੱਚ ਲੈ ਕੇ ਜਾਵਾਂਗੇ ਕਿਉਂਕਿ ਆ ਜਿਹੜਾ ਪਟਿਆਲਾ ਸ਼ਹਿਰ ਹੈ ਇਹ ਜਿਹੜੇ ਜਿਹੜੇ ਸ਼ਹਿਰ ਹੁਣੇ ਚੁਣੇ ने हरेक ਸ਼ਹਿਰ ਨੂੰ 1-1000 ਕਰੋੜ ਰੁਪਇਆ ਪ੍ਰਧਾਨ ਮੰਤਰੀ ਦੇ ਤਰਫੋਂ ਦਿੱਤਾ ਗਿਆ ਹੈ ਕਿ ਆ ਜਿਹੜੇ ਇਲਾਕੇ ਜਿਹੜੇ ਬਾਹਰ ਰਹਿ ਗਏ ਨੇ ਕਿ ਇਹਨਾਂ ਵਿੱਚ ਇਨਫਰਾਸਟ੍ਰਕਚਰ ਕ੍ਰੀਏਟ ਕਰਕੇ ਇਹਨਾਂ ਨੂੰ ਅੰਦਰ ਲਿਤਾ ਜਾਵੇ ਆਪਣੇ ਹਲਕੇ ਵਿੱਚ ਦੋ ਕਿਸ਼ਤਾਂ 250-250 ਕਰੋੜ ਦੀ ਆ ਚੁੱਕੀਆਂ ਨੇ 500 ਕਰੋੜ ਰੁਪਇਆ ਲੱਗ ਚੁੱਕਿਆ ਤੇ ਲੱਗਿਆ ਤੁਹਾਨੂੰ ਸਭ ਨੂੰ ਪਤਾ ਸਿਰਫ ਤੇ ਸਿਰਫ ਟਾਇਲਾਂ ਲੱਗੀਆਂ ਨੇ ਪਟਿਆਲੇ मैं ਤੁਹਾਨੂੰ ਭਰੋਸਾ ਦਿਵਾਉਣਾ ਕਿ ਅਗਰ ਮੈਨੂੰ ਮੌਕਾ ਮਿਲੇ ਤੁਹਾਡੀ ਸੇਵਾ ਕਰਨ ਦਾ ਅਸੀਂ ਪਹਿਲੇ ਆਂਦੇਸਾਰ ਇਸ ਇਲਾਕੇ ਨੂੰ ਅਸੀਂ ਪਹਿਲਾਂ ਮਿਊਨਿਸਪਲ ਕੰਪਰੀਸ਼ਨ ਵਿੱਚ ਲੈ ਕੇ ਜਾਵਾਂਗੇ ਇੱਕ ਡਿਸਪੈਂਸਰੀ ਖੋਲਾਂਗੇ ਇੱਥੇ ਇੱਕ ਬੱਚਿਆਂ ਦਾ ਸਕੂਲ ਜਿਹੜਾ ਅੱਜ ਤੱਕ ਆਪਣੀ ਜਿਵੇਂ ਕਹਿੰਦੇ ਆ ਬੇਸਿਕ ਨੀਡ ਹੈ ਇਨੇ 75 ਸਾਲਾਂ ਚ ਆਪਾਂ ਨੂੰ ਇਹੀ ਨਹੀਂ ਮਿਲਿਆ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚੋ ਆ ਪਾਰਟੀਬਾਜ਼ੀ ਤੋਂ ਉੱਟ ਕੇ ਇਮਾਨਦਾਰ ਲੋਕਾਂ ਨੂੰ ਇੱਕ ਵਾਰੀ ਮੌਕਾ ਦਿਓ ਅਗਰ ਆਪਾਂ ਆਪਣੇ ਬੱਚਿਆਂ ਦਾ ਭਵਿੱਖ ਤਾਂ ਸੁਧਾਰ ਚਾਹੁੰਦੇ ਇਨਾ ਕਹਿੰਦਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪਰਮਜੀਤ ਜੀ ਦਾ ਉਹਨਾਂ ਦੇ ਸਾਰੇ ਪਰਿਵਾਰ ਜੀ ਦਾ ਵਿਕਰਮਜੀਤ ਮੇਰੇ ਛੋਟੇ ਵੀਰ ਇਲਾਕੇ ਇੱਕ ਮੌਕਾ ਦਿੱਤਾ ਆਂ कि ਅਸੀਂ ਆਪਣੇ ਵਿਚਾਰ ਸਾਰਿਆਂ ਦੇ ਵਿੱਚ ਰੱਖ ਸਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਪਹਿਲੀ ਤੇ ਰਾਹੁਲ ਦੋ ਸ਼ਰਤਾਂ ਨੇ ਜਿਸ ਲਈ ਅਸੀਂ ਦੋ ਸ਼ਰਤਾਂ ਦੇ ਸਮਰਥਨ ਦੇਵਾਂਗੇ ਕਿਸੇ ਪਾਰਟੀ ਨੂੰ ਇੱਕ ਹੈਗਾ ਇੱਕ ਵੱਡਾ ਹਲਕੇ ਵਿੱਚ ਇੱਕ ਸਾਰ ਸਰਾਸ਼ਰ ਕਸਰ ਦੇ ਬਣਿਆ ਹੋਇਆ ਡਿੱਪੂ ਵੀ ਨਹੀਂ ਹੈ ਹੈ ਡਿੱਪੂ ਵੀ ਨਹੀਂ ਹੈ ਕੋਈ ਉਹਨਾਂ ਕਿਸੇ ਮਿਦਾਨੀਆ ਕੁਝ ਵੀ ਨਹੀਂ ਆਇਆ ਸਾਰੇ ਕੰਦੇ ਤੁਸੀਂ ਇਹ ਆ ਜਾਂਦੇ ਥੋੜੇ ਜਿਹੜੇ ਬੀਟੇ ਨੇ ਜਾਂ ਬੱਚੇ ਨੇ ਉਹਨਾਂ ਨੂੰ ਪੜਨ ਦੀ ਲੋੜ ਨਹੀਂ ਸੀ ਤੁਸੀਂ ਦੱਸੋ ਕੀ ਕਰੀਏ ਅਸੀਂ ਤਾਂ ਦੁੱਖ ਹੈ ਕਿ ਸੱਚੀ ਗੱਲ ਅਸੀਂ ਵੋਟ ਹੀ ਨਹੀਂ ਪਾਈ ਕੀ ਕਰੀਏ ਇਹ ਦੇਖ ਨਹੀਂ ਰਹੇ ਸਰ ਠੀਕ ਹੈ ਇਹ ਬੇਟਾ ਇਹ ਆਪਣਾ ਇਹ ਬੱਚੇ ਨਾਲ ਪਾਲਾ ਉਹਦਾ ਵੀ ਕੰਮ ਕਰਾਵਾ ਕੋਈ ਸਾਨੂੰ ਫਿਲਹਾਲ ਬੇਟਾ ਸਾਲ ਹੋ ਗਿਆ ਜਦ ਫੈਕਟਰੀਆਂ ਵੱਲ ਸਭ ਕੰਮ ਕਰ ਚੁੱਕਾ ਅੱਜ ਵੀ ਬੇਲਾ ਕੋ ਮੁਰੇ ਉਦਰੀ ਹੈ ਨਹੀਂ ਮੈਂ ਵੀ ਇਸੇ ਮੈਂ ਪ੍ਰਾਈਵੇਟ ਠੇਕੇਦਾਰਾਂ ਦਾ ਮੈਂ ਵੈਸੇ ਤੁਹਾਨੂੰ ਇੱਕ ਪੁੱਛਦਾ ਕਿ ਤੁਸੀਂ ਲੋਕਾਂ ਨੇ ਮੈਂ ਦੁਬਾਰਾ ਤੁਹਾਨੂੰ ਵੀ ਸਵਾਲ ਕਰੂੰਗਾ ਜੀ ਤੁਸੀਂ ਨੇ ਕਦੇ ਤੁਹਾਡੇ ਕੋਲੇ ਦਰਦ ਬਾਰੇ ਪਤਾ ਹੀ ਨਹੀਂ ਤੁਸੀਂ ਇਹ ਜੇ ਨੁਮਾਇੰਦਿਆਂ ਨੂੰ ਕਿਉਂ ਚੁਣਿਆ ਮੈਂ ਹੁਣ ਆਪਣੇ ਆਪਣਾ ਕਰਦਾ ਮੈਂ ਆਹ ਕਾ ਠੇਕੇਦਾਰਾਂ ਮੇਰੀ ਹੈ ਮੈਂ ਲੋਕਾਂ ਲੱਤੀ ਹੁਣ ਆਪ ਛਿਰੀਆਂ ਮਾਰ ਕੇ ਪੈਪਾਨਾ ਕੰਮ ਕਰਦਾ ਹਾਂ ਕੋਈ ਟਾਈਮ ਸੀ ਮੈਂ 10 ਬੰਦੇ ਰੱਖੇ ਸੀ ਕੰਮ ਤੇ ਉਹ ਮੇਰਾ ਹੁਣ ਬੇਟਾ ਆਇਆ ਇਸ ਨੂੰ ਮੈਂ 10th ਪਾਸ ਕਰਾ ਕੇ IT ਪਾਤਾ ਦੀ ਇਲੈਕਟ੍ਰੀਸ਼ੀਅਨ ਮੈਂ ਕਿਹਾ IT ਚ ਬਣ IT ਲਖਿੰਗਰ ਹਰ ਕਿਨ ਫਿਰ ਹਾਰ ਕਿਨ 9 ਸਾਲ ਘਰ ਨਾਲ ਤਾਂ ਕਿਤਾਬੀ